for first lord my queen again again for and for but this is the heart of the beat and put to the first, <laughs> तुम पर भी सिकरा में जग भी यदु जगत पूरा पट में देख दुनियाए मचते जल पड़ जादो आँख भी तुम पर भी सिकरा में जल में यदु जगत पूरा पट में देख दुनियाए मचते tere wakam bolo sir kare pat moti hunde famous rabb waag ni kamicha sank na phsaare ho mara hi mil ja me bande te pehne ukhe ਮੋਹਨੇ ਪੜੀ ਆਏ ਤੈਨੂੰ ਨੇ ਅਸਪਾਣ ਮੈਂ ਮੱਕੀ ਚੱਲ ਜੱਟ ਡੋਂਗੜੇ ਮੇ ਉੱਤੋਂ ਕੋਮਾ ਬਿਲੇ ਆ ਰੋੜ ਗੱਪ ਪਰ ਉਹ ਵੀ ਲੱਗੇ ਤੇ ਕਿੰਨੀ ਸਿੱਖਾਉਂਦੇ ਜਾਂਦੇ ਮੈਂ you are much to be